ਵਿੱਚ ਮਿਲ ਕੇ ਬੇਲੀ ਪਾਇਆਂ के ਉਹ ਵੱਧ ਕੇ ਧਾਰੀ ਵੰਡੀਆਂ यार ਲੈਂਦੇ ਨੇ ਯਾਰ ਨਹੀਂ ਪਾਉਂਦੇ ਜਦ ਕੇ ਪਹਾੜੀ ਕਿਸਮਤ ਗਲ ਮਿਓ ਫੜ ਜਵਾਨੀ ਦੇ ਵਿੱਚ ਬਣ ਗਈ ਇੱਕ ਸਹੇਲੀ ਅਦ ਵਿਚਾਲੇ ਛੱਡ ਕੇ ਤੁਰ ਗਈ ਗੁਲਜਨਦਾਰ ਪਹੇਲੀ ਚੜਦੀ ਉਮਰ ਜਵਾਨੀ ਦੇ ਵਿੱਚ ਬਣ ਗਈ ਇੱਕ